ਆਪਰਾ ਤੈਨੂੰ ਦਬਾਵਾਂਗੇ ਨਾ ਨਾ ਕਿਤੇ ਨਹੀਂ ਨਾ ਕੱਪੜਾ ਨਾ ਨਾ ਕੋਈ ਵੋਟ ਨਹੀਂ ਕੋਈ ਵੋਟ ਨਹੀਂ ਨਾ ਨਾ ਰਾਨਾ ਕੋਈ ਵੋਟ ਨਹੀਂ ਨਾ ਨਾ ਇਹ ਹਮਾਰਿਆਂ ਇਹ ਹਮਾਰਿਆਂ ਨਾ ਨਾ ਬਈ ਕੋਈ ਵੋਟ ਨਹੀਂ ਇੱਕ ਵੀ ਵੋਟ ਨਹੀਂ ਕੋਈ ਰਿਪੋਰਟ ਨਹੀਂ ਪੈਂਦੀ ਇੱਕ ਵੀ ਨਹੀਂ ਲਾਰੇ ਲਾ ਕੇ ਪਹਿਲਾਂ ਲੈ ਗਏ ਹੁਣ ਨਹੀਂ ਪੈਂਦੀ ਕੋਈ ਨਹੀਂ ਪੈਂਦੀ ਕੋਈ ਨਹੀਂ ਪੈਂਦਾ ਕੋਈ